ਸਤਿ ਸ੍ਰੀ ਅਕਾਲ ਨੌਜਵਾਨ ਸਾਥੀਓ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਬਾਤਾਂ ਪਹਿਲਾਂ ਵੀ ਕਈ ਵਾਰੀ ਕਰਕੇ ਗਏ ਆ ਤੁਸੀਂ ਸੁਣੀਆਂ ਵੀ ਆ ਮੋਬਾਈਲਾਂ ਦੇ ਜਰੀਏ ਮੇਰੇ ਪ੍ਰਚਾਰ ਨੂੰ ਮੇਰੀ ਸੋਚ ਨੂੰ ਮੇਰੀ ਸਮਝ ਨੂੰ ਸੁਣਦੇ ਰਹਿੰਦੇ ਹੋ ਬਸ ਹੁਣ ਸਮਾਂ ਬਹੁ ਨੇੜੇ ਆ ਆ ਅੱਠਾਂ ਦੀ ਕਹਾਣੀ ਐ ਇਨ੍ਹਾਂ ਅੱਠਾਂ ਦਿਨਾਂ ਦੇ ਵਿੱਚ ਜੇ ਅਸੀਂ ਆਪਣੀ ਸੋਚ ਆਪਣੀ ਸਮਝ ਬਣਾ ਲਈ ਇਸ ਪੰਜਾਬ ਪ੍ਰਤੀ ਪੰਜਾਬੀਅਤ ਪ੍ਰਤੀ ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰਤੀ ਤਾਂ ਫਿਰ ਮੈਨੂੰ ਲੱਗਦਾ ਕਿ ਫੈਸਲਾ ਗਲਤ ਨਹੀਂ ਕਰੋਗੇ ਫੈਸਲਾ ਸਹੀ ਕਰੋਗੇ ਇਸ ਕਰਕੇ ਬਹੁਤੀਆਂ ਲੰਮੀਆਂ ਚੌੜੀਆਂ ਗੱਲਾਂ ਮੈਂ ਨਹੀਂ ਕਰਨੀਆਂ ਆਮ ਤੌਰ ਤੇ ਮੈਂ ਦੇਖਦਾ ਕਿ ਕੋਈ ਬਰਾਫੇ ਗੰਡਾ ਮੇਰੇ ਖਿਲਾਫ ਹੋ ਰਿਹਾ ਹੈ ਮਿੰਟ ਸਕੀਰ ਬਾਦਲ ਮੌਣੀ ਬੋਲਿਆ 18 ਮਿੰਟ ਮੇਰੇ ਦੀ ਬੋਲੀ ਗਿਆ ਮੰਗਤ ਰਾਜ ਬਾਂਸਲ ਪਿੰਡਾਂ ਜਾਂਦਾ ਇੱਕੋ ਹੀ ਪ੍ਰਚਾਰ ਕਰਦਾ ਕਹਿੰਦਾ ਜੇ ਗੋਲੀਆਂ ਚਲਾਉਣੀਆਂ ਲੱਖੇ ਨੂੰ ਲਿਆਓ ਜੇ ਸ਼ਾਂਤੀ ਕਰਨੀ ਹੈ ਸ਼ਾਂਤੀ ਲਿਆਉਣੇ ਸਾਨੂੰ ਲਿਆਓ ਵੀ ਲੱਖਾ ਕਿਹੜੇ ਬੰਦੇ ਮਾਰਦਾ ਫਿਰਦਾ ਜੀ ਲੱਖੇ ਦਾ ਘਤੀਰ ਸੀ ਇੱਕ ਬਿਸ਼ੋਕਰ ਸੀ ਲੱਖੇ ਨੇ ਉਹਦੇ ਬਾਰੇ ਬੜੀ ਵਿਵਕੀ ਦੇ ਨਾਲ ਬਿਆਨ ਇਹ ਵੀ ਪਰਚਾਲ ਇਹੀ ਕਰਦੇ ਆ ਲੱਖਾ ਮਾੜਾ ਜੀ ਲੱਖੇ ਨੇ ਆਹ ਕਰਤਾ ਲੱਖਾ ਗੈਂਗਸਟਰ ਰਿਆ ਮਖਾ ਮੈਂ ਤਾਂ ਨਹੀਂ ਮਿੱਤਰਾ ਕਦੇ ਮੁੱਕ ਰਿਆ ਆਪਣੀ ਜ਼ਿੰਦਗੀ ਦਾ ਹਰ ਪੱਖ ਕਿਤਾਬ ਵਾਂਗ ਖੋਲ ਕੇ ਰੱਖਿਆ ਹੈ ਕਿ ਕੀ ਸੀ ਕੌਣ ਸੀ ਕੀ ਕਰਦੇ ਰਹੇ ਆ ਪਰ ਭਰਾਵਾ ਤੇਰੇ ਵਾਂਗੂ ਤਾਇਏ ਦੀ ਜ਼ਮੀਨ ਤਾਂ ਨਹੀਂ ਦੱਬੀ ਤੇ ਨਾ ਤਾਇਏ ਕੋਸ਼ਤੋ ਘਾੜੀ ਦਾ ਪਰਚਾ ਦਰਜਾ ਲੜਦੇ ਸੀ ਇਹ ਕਾਗਜ਼ਾਂ 'ਚ ਪੜਦੇ ਸੀ ਬੁਰਪ ਬਣ ਕੇ ਲੜਦੇ ਰਹੇ ਆ ਅਸੀਂ ਕਦੇ ਮੁਕਰੇ ਵੀ ਜ਼ਿੰਦਗੀ 'ਚ ਕਿੱਲੇ ਕੋਹੇ ਪਰ ਭਰਾਵੋ ਇਹ ਗੱਲਾਂ ਕਰਕੇ ਸਾਰੇ ਇਕੱਠੇ ਮੇਰੇ ਖਿਲਾਫ ਹੋਏ ਫਿਰਦੇ ਆ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦਾ ਵਿਧਾਨ ਸਭਾ 'ਲੀ ਪਹੁੰਚਣਾ ਚਾਹੀਦਾ ਕਿਉਂਕਿ ਪਤਾ ਇਹਨਾਂ ਨੂੰ ਵੀ ਹੈ ਜੇ ਪਹੁੰਚ ਗਿਆ ਤਾਂ ਸਾਰਿਆਂ ਨੂੰ ਕਰੂਗਾ ਜਾਂ ਆਮ ਤੌਰ ਤੇ ਕਹਿੰਦੇ ਆ ਕਿ ਕਿਹੜਾ ਸਰਕਾਰ ਬਣ ਯਾਰ ਇੱਕ ਅੱਲਾ ਕੀ ਕਰ ਦੂਗਾ ਸਰਕਾਰ ਦਾ ਪਤਾ ਨਹੀਂ ਕੀ ਦੀ ਬਣਨੀ ਐ ਕੱਲਾ ਹੀ ਸੀ ਬਾਈ ਹੁਣ ਤੱਕ ਜੇ ਲੜਾਈ ਪੰਜਾਬੀ ਮਾਂ ਬੋਲੀ ਲਈ ਲੜਿਆ 16 ਪਰਚੇ ਵੀ ਦਰਜ ਕਰਾਏ ਸਾਢੇ 3 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਆਹ ਮਸਲਾ ਹੱਲ ਵੀ ਕਰਾਇਆ ਜਿੰਨੇ ਮੁੱਦੇ ਚੱਕਿਆ ਕਿਸਾਨੀ ਅੰਦੋਲਨ ਦੀ ਗੱਲ 6 ਮਹੀਨੇ ਘਰੋਂ ਬਾਹਰ ਰਿਹਾ ਲੱਖ ਰੁਪਿਆ ਸਿਰ ਤੇ ਨਾਮ ਸੀ ਦਿੱਲੀ ਪੁਲਿਸ ਭਾਲਦੀ ਸੀ ਮੈਂ ਵੀ ਬਾਹਰ ਨਾ ਬਣਾ ਕੇ ਬਹਿ ਜਾਂਦਾ ਵਧੀਆ ਬਹਾਨਾ ਮਿਲ ਗਿਆ ਵੀ ਪੁਲਿਸ ਭਾਲਦੀ ਐ ਪੂਰੇ ਪੰਜਾਬ ਚ ਰੈਲੀਆਂ ਕੀਤੀਆਂ ਲੋਕਾਂ ਨੂੰ ਲਾਹਮੰਦ ਕੀਤਾ ਕਾਫਲੇ ਬੰਨ ਬੰਨ ਦਿੱਲੀ ਵੱਲ ਤੋਰਿਆ ਮੇਰੇ ਖਿਲਾਫ ਦਿੱਲੀ ਤੋਂ ਸਟੇਟ ਤੋਂ ਫਤਵੇ ਜਾਰੀ ਹੋਏ 26 ਜਨਵਰੀ ਤੋਂ ਬਾਅਦ ਕਿ ਕਿਸਾਨੀ ਅੰਦੋਲਨ ਦਾ ਗਦਾਰ ਐ ਕੌੜਾ ਘੁੱਟ ਪਰ ਕੇ ਸਵਰੰਦਰੀ ਪੀ ਗਿਆ ਮਖਾ ਨਹੀਂ ਅੱਜ ਮੇਰਾ ਬੋਲਿਆ ਇੱਕ ਵੀ ਸ਼ਬਦ ਅੰਦੋਲਨ ਨੂੰ ਖਤਮ ਕਰਾ ਦੂਗਾ ਔਰ ਮੈਨੂੰ ਇਹ ਕੱਲ ਦੀ ਸਮ ਸੀਗੀ ਕਿ ਜੇ ਪੰਜਾਬ ਅੰਦੋਲਨ ਹਰ ਗਿਆ 26 ਨਵੰਬਰ ਨੂੰ ਗਏ ਸੀ ਦਿੱਲੀ ਔਰ 27 ਨਵੰਬਰ ਨੂੰ ਮਰੇ ਹੱਥ ਦੇ ਵਿੱਚ ਮੈਗਸੀ ਜੇ ਪੰਜਾਬ ਜਿੱਤ ਗਿਆ ਸਮਝੋ 100 ਸਾਲ ਲਈ ਲੜਨ ਲਈ ਤਿਆਰ ਹੋ ਗਿਆ ਜੇ ਪੰਜਾਬ ਹਾਰ ਗਿਆ ਪਰ ਤਵਾ ਹੋ ਜਾਣਾ ਇੱਕ ਕੋਈ ਸੋਚ ਲੈ ਕੇ ਚੱਲਿਆ ਇਧਰ ਰਾਦੇ ਕੀਤੀ ਬੰਨ ਕੇ ਪੰਜਾਬ ਲਈ ਲੜਦਾ ਰਿਹਾ ਜਿਹੜੀ ਮਰਜੀ ਸਰਕਾਰ ਹੋਵੇ ਜਿਹੜੇ ਮਰਜੀ ਲੀਡਰ ਹੋਣਾ ਚੰਨੀ ਵਰਗੇ ਸਿੱਧੂ ਵਰਗੇ ਰੰਧਾਵੇ ਵਰਗੇ ਪਰਦਰ ਸਿੰਘ ਵਰਗੇ ਮੁਰੇ ਹੋ ਕੇ ਆ ਪੰਜਾਬ ਦੇ ਮੁੱਦਿਆਂ ਦੇ ਸਵਾਲ ਕੀਤੇ ਆ ਇਸ ਕਰਕੇ ਸਾਰੇ ਇਕੱਠੇ ਹੋਣਗੇ ਭਰਾਵੋ ਹੁਣੇ ਆ ਮੇਰੀਆਂ ਆ ਘੱਟ ਵੱਡ ਕਰਕੇ ਕਿ ਲੱਖਾਂ ਕਹਿੰਦਾ ਮੈਂ ਵੋਟਾਂ ਕੇ ਪੱਤਰੇ ਵਾਜੂ ਪੱਤਰੇ ਵਾਚਨੇ ਹੁੰਦੇ ਪੱਤਰੇ ਵਾਚਣ ਵੇਲੇ ਆਵਾਜ਼ ਜਾਂਦਾ ਬਈ ਦਰਦ ਦਾ ਸੀਨੇ ਧੜਕਦਾ ਹੈ ਸੱਤ ਸਾਲ ਹੋ ਗਏ ਆਪਣੇ ਘਰੋਂ ਨਿਕਲੇ ਹੋਏ ਨੂੰ ਦਿਨ ਰਾਤ ਕਿਤਾ ਪੂਰੇ ਪੰਜਾਬ ਚ ਜਨ ਹਰ ਮਸਲਾ ਯਾਰ ਮੁੱਦੇ ਦੇ ਬੋਲੇ ਜਿਹੜੇ ਕਹਿੰਦੇ ਇਕੱਲਾ ਹੀ ਕਰ ਦੂੰ ਡਾਕਟਰ ਘੇਰਦਾ ਰਹਿਆ ਇਹਨੇ ਲੁੱਟ ਕਰਦੇ ਲੋਕਾਂ ਦੀ ਨਾ ਗਰੀਬ ਦੇਖਣਾ ਨਾ ਵੀਰ ਦੇਖਣਾ मरे ਪਏ ਬੰਦੇ ਨੂੰ ਪਾ ਕੇ ਲੱਖਾਂ ਰੁਪਏ ਬਿੱਲ ਬਣਾ ਲੈਂਦੇ ਆ ਘੇਰੇ ਆ ਤਿੰਨ ਪਰਚੇ ਵੀ ਦਰਜ ਕਰਾਏ ਆ ਆ ਸਕੂਲ ਘੇਰਦਾ ਰਹੇ ਜਿਹੜੇ ਇੱਥੇ ਲੋਕਾਂ ਨੂੰ ਕਰੋਨੇ ਦੇ ਵਿੱਚ ਆਨਲਾਈਨ ਪੜਾਈ ਦਾ ਬਹਾਨਾ ਬਣਾ ਕੇ ਤੇ ਫੀਸਾਂ ਲੁੱਟ ਕਰਦੇ ਸੀਗੇ ਵੀ ਨਾ ਇਕੱਠਾ ਦਿੱਲੀ ਦੇ ਲੋਕਾਂ ਦੇ ਬੱਚਾ 23 ਫਰਵਰੀ ਨੂੰ ਮਹਾਰਾਜ ਰੇਲੀ ਦੇ ਉੱਤੇ ਦਿੱਲੀ ਪੁਲਿਸ ਨੂੰ ਕਹਿ ਕੇ ਆਇਆ ਤਾਕਤਵਰ ਹੁੰਦਾ ਕੱਲਾ ਨਹੀਂ ਬੰਦਾ ਲੋਕ ਨਾਲ ਹੁਣ ਪਿੰਡਾਂ ਦੇ ਲੋਕ ਕਾਲੀਆਂ ਭਰ ਭਰ ਕੇ ਗੱਡੀਆਂ ਭਰ ਭਰ ਕੇ ਮੋਟਰਸਾਈਕਲਾਂ ਤੇ ਨੌਜਵਾਨ ਬਜ਼ੁਰਗ ਮਾਮਾ ਭੈਣਾ ਹਜ਼ਾਰਾਂ ਬੰਦਾ ਨਾਰਾਜ਼ ਪਹੁੰਚਿਆ ਸੀ ਲੋਕ ਨਾਲ ਹੁਣ ਨਾ ਸਰਕਾਰਾਂ ਕੁਝ ਕਰ ਸਕਦੀਆਂ ਨੇ ਨਾ ਪੁਲਿਸਾਂ ਕੁਝ ਕਰ ਸਕਦੀਆਂ ਤੇ ਇਸ ਕਰਕੇ ਤੁਹਾਡੇ ਹਾਉਸਲੇ ਨਾਲ ਤੁਹਾਡੇ ਸਹਿਯੋਗ ਨਾਲ ਤੁਰੇ ਫਿਰਦੇ ਆ ਬਾਈ ਚੱਲ ਸੋ ਚੱਲ ਆ ਕਿ ਜੇ ਕਿਤੇ ਪੰਜਾਬ ਯਾਰ ਬਚ ਰਵੇ ਪਾਣੀ ਸਾਡੇ ਮੁੱਕ ਚੱਲੇ ਬੋਲੀ ਸਾਡੀ ਮਰ ਚੱਲੀ ਜਵਾਨੇ ਸਾਡੀ ਚਟਿਆ ਨਾਲ ਖਤਮ ਹੋ ਚੱਲੀ ਆ ਹੁਣ ਆਏ ਆ ਆ ਨੌਜਵਾਨ ਦੇ ਨਾਲ ਹੀ ਆ ਸੈਟਰ ਸੱਡਣਾ ਆ ਖੜਾ ਹੈ ਪਿਛਲੇ ਪਿੰਡ ਦਾ ਆ ਜਾ ਯਾਰ ਵਾਹਾਂ ਦਿਖਾ ਦੇ ਤੇਰੀਆਂ ਯਾਰ ਕਿਵੇਂ ਟੀਕੇ ਲਾ ਲਾ ਪਹਿਲੀ ਵਾਰ ਦਿਖਾਈ ਕੀ ਕੇ ਲਾਲਾ ਕਿਵੇਂ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਐ ਮੈਂ ਬੋਲਣ ਕਹਾਂਦੀ ਮਾਂ ਵਿਚਾਲੀ ਰੋਣ ਲਾ ਕੀ ਕਹਿੰਦੀ ਕਹਿੰਦੀ ਭਰਾਵਾ ਮੇਰੇ ਜਵਾਕ ਨੂੰ ਬਚਾ ਲਾ ਮਾਂ ਚੱਲ ਨਾਲ ਸੈਂਟਰ ਛੱਡ ਦਿਆ ਕੇ ਇਹੋ ਜਿਹਾ ਸੈਂਕੜੇ ਮਾਮਾ ਦੇ ਪੁੱਤੜੇ ਰੋਜ਼ ਮਰਦੇ ਆ ਅਬਾਲਿਆ ਵਾਲੀ ਪਿੰਡ ਮੈਂ ਗਿਆ 20 21 ਸਾਲ ਦੀ ਨੌਜਵਾਨ ਕੁੜੀ ਕਹਿੰਦੀ ਬਾਈ ਮੇਰੇ ਮੇਰਾ ਕੋ ਜਵਾਬ ਚੱਕਿਆ ਉਹਦੇ ਤੋਂ ਦੋ ਕੁ ਮਹੀਨੇ ਦਾ ਗੋਦੀ ਕਹਿੰਦੀ ਮੇਰੇ ਘਰ ਵਾਲਾ ਮਰ ਗਿਆ ਦੱਸੋ ਜੀ ਜ਼ਿੰਦਗੀ ਕਿਵੇਂ ਲੰਘੂਗੀ ਦਾਸ ਮੁੰਡੇ ਕੋਈ ਵੀ ਚ ਮਰੇ ਆ ਵਾਲਿਆਂ ਵਾਲੀ 40 42 ਹੋਰ ਮਰਦਾਂ ਦੇ ਕਿਨਾਰੇ ਖੜੇ ਆ ਆ ਸਾਡੇ ਹਾਲਾਤ ਐ ਇੱਥੇ ਪਿੰਡਾਂ 'ਚ ਹਰ ਘਰ 'ਚ ਵਿਕੀ ਜਾਂਦਾ ਦੁਕਾਨਾਂ ਦੇ ਵਿਕੀ ਜਾਂਦਾ ਹੈ ਬੁੜੀਆਂ ਵੇਚੀ ਜਾਂਦੀਆਂ ਅਸੀਂ ਦਾੜਿਆਂ ਦਾ ਬੁੜੀਆਂ ਵੇਚੀ ਜਾਂਦੀਆਂ ਹਾਲਾਤ ਇਹੋ ਜਿਹੇ ਹੋਏ ਪਏ ਆ ਆਰਾਮਨਗਰ ਮੈਂ ਪਿੰਡ ਬੋਲਣ ਗਿਆ ਬੋਲ ਕੇ ਨਿਕਲਿਆ ਇਹ ਮੁੰਡਾ ਕਹਿੰਦਾ ਭਾਈ ਘਰੇ ਜਾ ਕਹਿੰਦੇ ਉਹ ਚਟੇ ਦੇ ਖਿਲਾਫ ਬੋਲੀ ਉਹਨਾਂ ਚਾਹ ਛੱਕੜੇ ਘਰੇ ਹੈ ਕਿਹੜਾ ਮੱਥੇ ਲੈ ਆ ਸਭ ਤੋਂ ਵੱਡਾ ਮਸਲਾ ਤਾਂ ਆ ਹ ਯਾਰ। ਕੀ ਕਰਾਂਗੇ ਬਈ ਗਲੀਆਂ ਨਾਲੀਆਂ, ਛੱਪੜਾਂ ਦੇ ਪਾਣੀ ਕੱਢਣਾਂ ਦੀ ਗੱਲ ਜਿਹੜੇ ਜਵਾਬ ਹੀ ਨਾ ਬਚੇ ਯਾਰ। ਸਾਲ ਦੇ ਜਵਾਬ ਚਟੇ ਨਾਲ ਸੁਰੇਚਰ ਦੇ ਕੈਸੂਲ ਗੋਲੀਆਂ ਖਾਈ ਜਾਂਦੇ ਆ। ਬਾਕੀ ਆ ਗੱਲ ਮੇਰੀ ਗੱਲ ਸੁਣ ਲੋ ਬੇਬੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆ ਕੋਈ ਕਹਿੰਦਾ 1000 ਦੇਵਾਂਗੇ ਕੋਈ ਕਹਿੰਦਾ 2000 ਦੇਵਾਂਗੇ ਪਹਿਲਾਂ ਮੋਦੀ ਵਾਲਾ 15 ਲੱਖ ਆ ਗਿਆ ਕੈਪਟਨ ਵਾਲਾ ਆ ਗਿਆ ਹੁਣ ਉਹ ਜੇ ਹੁਣ ਆ ਜਾਣੇ ਬਾਕੀ ਮੇਰੀ ਗੱਲ ਹੋਰ ਸੁਣ ਲੋ ਚੂੜਾ ਟੁੱਟ ਗਿਆ ਮੰਜੇ ਦੇ ਪਈਆ ਪਾਕ ਪਈ ਗਈ ਬੁਰਾ ਹਾਲ ਹੈ ਪੈਸਾ ਨਹੀਂ ਚੌਪਿੰਡ ਗਿਆ ਕਿ ਉਹਦੀ ਲੱਤ ਵੱਡੀ ਪਈ ਦੇ ਕੋਈ ਲਾ ਕਰਾਉਣ ਨੂੰ ਪੈਸਾ ਨਹੀਂ ਲੋਕਾਂ ਦੇ ਘਰਾਂ ਜਾਂਦੇ ਆ ਕੋ ਟੀਵੀ ਨਾਲ ਕੋ ਕੈਂਸਰ ਨਾਲ ਕੋ ਕਾਲੇ ਪੀੜਿਆਂ ਨਾਲ ਬੁਰਾ ਹਾਲ ਹੈ ਕੀੜਿਆਂ ਮਕੌੜਿਆਂ ਵਰਗੀ ਜ਼ਿੰਦਗੀ ਆ ਲੋਕਾਂ ਦੀ ਨਰਕਾਂ ਵਰਗੀ ਜ਼ਿੰਦਗੀ ਆ ਲੋਕਾਂ ਦੀ 70 ਸਾਲ ਹੋ ਗਏ ਇਹ ਮਨਖਰੀਂਦਰ ਵੋਟਾਂ ਪੈਂਦੀਆਂ ਨੂੰ ਔਰ 50 ਸਾਲਾਂ ਬਾਅਦ ਆਉਂਦੇ ਐ ਢੂਠਾ ਫੜਾ ਕੇ ਤੁਰ ਜਾਂਦੇ ਐ ਵੀ ਆ ਫੜੋ ਢੂਠਾ ਅਸੀਂ ਧੀਰ ਪਾਵਾਂਗੇ ਕੋਈ 500 ਪਾਉਂਦਾ ਕੋਈ 1000 ਪਾਉਂਦਾ 200 ਜੁੰਟ ਦੀ ਗੱਲ ਕਰਦਾ 400 ਜੁੰਟ ਦੀ ਗੱਲ ਕਰਦਾ ਕਿਹੜਾ ਬੰਦਾ ਰਜਗਾਰ ਦੀ ਗੱਲ ਕਰਦਾ ਨੌਕਰੀਆਂ ਦੀ ਗੱਲ ਕਰਦਾ ਸਕੂਲਾਂ ਦੀ ਗੱਲ ਕਰਦਾ ਯੂਨੀਵਰਸਿਟੀਆਂ ਕਾਲਜਾਂ ਦੀ ਗੱਲ ਕਰਦਾ जिन्ने पैसे 135 ਲੋਕਾਂ ਕੋਲੇ ਆ ਉੰਨੇ پیسے 142 ਬੰਦਿਆਂ ਕੋਲੇ ਆ ਇੱਕ ਪਾਸੇ ਉਹ ਲੋਕ ਹੈ ਜਿਨ੍ਹਾਂ ਦੇ ਇੱਕ ਇੱਕ ਰਾਤ ਦੇ ਖਾਣਿਆਂ ਦਾ ਬਿੱਲ ਰੋਟੀਆਂ ਦਾ ਬਿੱਲ 10-10 ਲੱਖ ਰੁਪਈਆ ਬਣ ਜਾਂਦਾ ਵੱਡੇ ਵੱਡੇ ਹੋਟਲਾਂ 'ਚ ਇੱਕ ਪਾਸੇ ਉਹ ਲੋਕ ਹੈ ਦੋ ਟਾਈਮ ਦੀ ਰੋਟੀ ਤੋਂ ਮਹਤਾਜ दुनिया ਸਾਜਣ ਵਾਲੇ ਨੇ ਦੁਨੀਆ ਸਾਜੀ ਹੈ ਤੁੱਪ ਹਵਾ ਅਸਮਾਨ ਧਰਤੀ ਪਾਣੀ ਇੱਕੋ ਜ ਹੈ ਸਾਰਾ ਦਾ ਰੰਗ ਵੀ ਇੱਕੋ ਜ ਖੂਨ ਦਾ ਪਰ ਇਹ ਬੱਚਰਾ ਕਿਉਂ ਆ ਕੇ ਸੋਚਿਆ ਬੋਟਾ ਦਾ 5 ਸਾਲ ਬਾਅਦ ਫੇਰ ਆਈਆਂ ਲੋਕ ਐਸੇ ਬੋਟਾ ਵੇਲੇ ਕਿਉਂ ਆਉਂਦੇ ਐ ਸੋਚ ਬਦਲੋ ਸਮਝ ਬਦਲੋ ਆਪਣੇ ਜਵਾਕਾਂ ਦੇ ਸਕੂਲ ਮੰਗੋ ਕਾਰਜ ਮੰਗੋ ਯੂਨੀਵਰਸਿਟੀ ਦਾ ਮੰਗੋ ਮੰਗੋ ਰੋਜ਼ਗਾਰ ਦਿਓ ਇਹ ਮੰਗੋ ਨੌਕਰੀਆਂ पर मैं 14 ਦੀ ਗੱਲ ਆ ਯਾਤਰੀ ਪੰਡਾ ਗੱਲਾਂ ਬੋਲੀਗਾ ਸੰਗ ਪਾੜੀ ਦਾ 2 ਘੰਟੇ ਚਾਰ ਪੰਜ ਮਾਈਆਂ ਉੱਠ ਕੇ ਖੜੀਆਂ ਹੋ ਗਏ ਕਹਿੰਦੀਆਂ ਪੁੱਤ ਪੈਂਛੀ ਜਿਵਾ ਦੇ ਉਹ ਮਾ ਬੇਬੇ ਪੈਂਛੀਆਂ ਨਾਲ ਛੋਟੀਆਂ ਗੱਲਾਂ ਨੇ ਇਹਦਾ ਛੁਟਕੀ ਦੇ ਕੰਮ ਆ ਲੱਗ ਜਾਣੇ ਆ ਕਿਸੇ ਮੰਤਰੀ ਕੋਲ ਨਹੀਂ ਜਾ ਕੇ ਨਤੀਜ ਮੰਗੀ ਮੈਨੂੰ ਪਤਾ ਕਿ ਗ੍ਰਾਂਟਾਂ ਕਿੱਥੋਂ ਆਉਂਦੀਆਂ ਡੀਸੀ ਕੋਲ ਕਿਹੜੇ ਫੰਡ ਆਉਂਦੇ ਆ ਸੈਂਟਰ ਦੇ ਕਿਹੜੇ ਫੰਡ ਆਉਂਦੇ ਆ ਪੰਜਾਬ ਸਰਕਾਰ ਦੇ ਕਿਹੜੇ ਫੰਡ ਆਉਂਦੇ ਆ ਪਰ ਤਹਾਡੇ ਕੋਲ ਯੋਗਤ ਹੋਣੀ ਚਾਹੀਦੀ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਕੰਮ ਇੱਥੇ ਕੋਈ ਵੀ ਨਹੀਂ ਬਾਈ ਰੁਕਦਾ ਹੁੰਦਾ ਕੰਮ ਦਾ ਡਾਇਰੈਕਟਰ ਤੇ ਚੱਲਦਾ ਅੱਜਕੱਲ ਸਾਰਾ ਕੁਝ ਮੈਂ ਇੱਕੋ ਹੀ ਗੱਲ ਜਾਣਾਂ ਜਾਂਗ ਮਰੇ ਭੂਤ ਵੀ ਲੱਗਦੇ ਆ ਪਰ ਮੈਂ ਬਥੇਨਾ ਪਾਰਟੀਆਂ ਆ ਤੇ ਸਾਡੇ ਵੱਲੋਂ ਲੈ ਲੋ ਸਾਡੇ ਵੱਲੋਂ ਲੈ ਲੋ ਮੈਂ ਕਿਹਾ ਨਹੀਂ ਲੋਕਾਂ ਦਾ ਲੱਖਾ ਤੇ ਲੋਕ ਲੱਖੇ ਨੇ ਆ ਲੋਕਾਂ ਦੀ ਲੜਨਾ ਹੈ ਜਿੱਤਾਂ ਚਾਹੇ ਹਰਾ ਗੱਲ ਜਿੱਤਣ ਹਾਲ ਦੀ ਤਾਂ ਹੈ ਹੀ ਨਹੀਂ ਹੈ गलता, ਤਾਂ ਪੰਜਾਬ करनी ਕਰਨੀ ਆ ਪੰਜਾਬੀ ਦੀ ਕਰਨੀ ਆ ਆਪਣੇ ਲੋਕਾਂ ਆਪਣੀ ਕੌਮ ਆਪਣੀ ਧਰਤੀ ਦੀ ਗੱਲ ਕਰਨੀ ਆ ਛੋਡੇ ਵਾਂਗੂ ਮੇਰੇ ਕੋਲ ਲਾਰੇ ਨਹੀਂ ਲੱਗਣੇ ਝੂਠ ਬਾਣੀ ਬਜਣੇ ਪਰ ਕੱਲ ਮੈਨੂੰ ਭਾਈ ਬਤੌਰ ਪਾਸ ਸਖ ਬਾਪੂ ਮਿਲਿਆ ਕਹਿੰਦਾ ਸ਼ੇਰਾ ਬਾਕੀ ਦਾ ਤੇਰੀਆਂ ਗੱਲਾਂ ਠੀਕ ਪਰ ਬਹਾਂ ਨਹੀਂ ਯਾਰ ਬਾਪੂ ਮੈਂ ਤਾਂ ਲੋਕਾਂ ਨੂੰ ਜਗਾਉਣ ਲਈ ਆਇਆ ਹੋਕਾ ਦੇਣ ਲਈ ਆਇਆ ਸਨੇਹਾ ਦੇਣ ਲਈ ਆਇਆ ਕਿ ਪੰਜਾਬ ਦੇ ਲੋਕੋ ਸਮਾਂ ਪੰਜਾਬ ਬਚਿਆ ਨਹੀਂ ਬਈ ਮੈਨਾਂ ਲਈ ਲੜਦੇ ਰਹਿਣਾ ਮੈਨਾਂ ਤੜਫਾ ਦਰਦ ਆ ਸੀਨਾ ਦੇ ਵਿੱਚ ਕਿ ਨਹੀਂ ਯਾਰ ਕੀ ਸੁਣਦੀ ਐ ਪੰਜਾਬ ਨੂੰ ਦੇਖ ਕੇ ਰਾਤਾਂ ਦੀ ਨੀਂਦ ਉੱਡ ਜਾਂਦੀ ਐ ਕਿ ਪੰਜਾਬ ਸਿਆ ਕਿੱਧਰ ਨੂੰ ਹੋ ਚੱਲਿਆ ਯਾਰ ਕਿੱਧਰ ਨੂੰ ਚਲੀ ਤੇਰੀ ਜਵਾਨੀ ਜਦ ਬਾਈ ਗੁਰਪ੍ਰੀਤ ਨੇ ਗੱਲ ਕੀਤੀ ਐ ਸਵਾ ਲੱਖ ਵਿਦਿਆਰਥੀ ਪੰਜਾਬ ਦਾ ਹਰ ਸਾਲ ਬਾਹਰ ਜਾ ਰਿਹਾ ਹੈ 9 ਲੱਖ 43 ਹਜ਼ਾਰ ਵੋਟ ਬਣਨੀ ਚਾਹੀਦੀ 338 ਹਜ਼ਾਰ ਵੋਟ ਬਣੀਆਂ ਪੰਜਾਬ ਦੀ ਆਬਾਦੀ ਖਾਲੀ ਹੋ ਰਿਹਾ ਕੌਣ ਆ ਗਿਆ ਇੱਥੇ ਯੂਪੀ ਬਿਹਾਰ ਬੰਗਾਲ ਦੇ ਭੱਗੇ ਆ ਕੇ ਬਹਿ ਗਏ ਛੱਦਰਾਂ ਤੇ ਪੱਠਿਆਂ ਤੇ ਟੋਲ ਪਲਾਜ਼ਾਂ ਤੇ ਬੈਂਕਾਂ ਤੇ ਸਰਕਾਰੀ ਨੌਕਰੀਆਂ ਦੇ ਪ੍ਰਾਈਵੇਟ ਨੌਕਰੀਆਂ ਦੇ ਯੂਪੀ ਬਿਹਾਰ ਬੰਗਾਲ ਬੈਠੇ ਸਾਡੇ ਲੋਕ ਇੱਥੇ ਕਿ ਤੇਰਾ ਮਰ ਰਹਾ ਜਵਾਨੀ ਜਾਂ ਬਾਹਰ ਨੂੰ ਭੱਜ ਰਹੀ ਹੈ ਉਲਟਾ ਸਵੀਰਵਾਲਨ ਵਰਗੇ ਕਹਿੰਦੇ ਦਾ ਲੱਖ ਦਿਆ ਕਰਾਂਗੇ ਨਾ ਆਈਲੈਸ ਕਰਕੇ ਤੇ ਮੇਲਾ ਕਰਦੇ ਪੰਜਾਬ ਨੂੰ ਯਾਰ ਸਿਰ ਲੈਣ ਖਾਤਰ ਤੁਸੀਂ ਪੰਜਾਬ ਮੈਂ ਤੁਰਕ ਮਾ ਰਹੇ ਆ ਇੱਕ ਗੱਲ ਯਾਦ ਰੱਖਿਓ ਇੰਨੇ ਖੜੇ ਸੁਣਦੇ ਹੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਦੁਨੀਆ ਦੀ ਹਰ ਸ਼ੈ ਚੀਜ਼ ਪ੍ਰਾਪਤ ਕਰ ਲਓਗੇ ਜੇ ਇੱਕ ਵਾਰੀ ਤੁਹਾਡਾ ਇਤਿਹਾਸ ਮਰ ਗਿਆ ਤੁਹਾਡੀ ਵਿਰਾਸਤ ਮਰ ਗਈ ਤੁਹਾਡੀ ਬੋਲੀ ਮਰ ਗਈ ਤੁਹਾਡੇ ਪਾਣੀ ਮਰ ਗਏ ਇਹ ਕਿਸੇ ਕੀਮਤ ਤੇ ਹਾਸਲ ਹਜ਼ਾਰਾਂ ਸੰਕੜੇ ਸਾਲ ਲੱਗਦੇ ਆ ਤਾਂ ਕੂਪ ਦਾ ਫਰਜ਼ਾ ਤਾਂ ਪਕਾਰ ਦਾ ਫਰਜ਼ਾ ਤਾਂ ਲੋਕਾਂ ਨੂੰ ਜਗਾਉਂਦਾ ਫਰਜ਼ਾ ਲੋਕੋ ਪੰਜਾਬ ਦੇ ਜਾਗੋ ਮਰ ਚੱਲਿਆ ਪੰਜਾਬ ਸਾਡਾ ਮਰ ਚੱਲਿਆ ਚਾਰ ਫੇਰੋਂ ਪੰਜਾਬ ਨੂੰ ਘੇਰਾ ਪਿਆ ਹੋਇਆ ਕਿਸੇ ਪਾਸੋਂ ਕੋਈ ਠੰਡਾ ਬੁੱਲਾ ਨਹੀਂ ਪੰਜਾਬ ਨੂੰ ਆਉਂਦਾ ਤੱਤੀਆਂ ਹਵਾਵਾਂ ਨੇ ਘੇਰ ਲਿਆ ਪੰਜਾਬ ਚਾਰ ਸੇਰੋ ਜਰਾਂ ਨੂੰ ਸਾਡੀ ਸਾਡੇ ਪਾਈ ਹੋਈ ਹੈ ਹੌਲੀ ਹੌਲੀ ਹੌਲੀ ਤੁਹਾਨੂੰ ਕਰਨ ਆਇਆ ਸੀ ਜੇ ਤੁਹਾਨੂੰ ਲੱਗਦਾ ਕਿ ਇਹ ਇਨਸਾਨ ਪੰਜਾਬ ਲਈ ਲੜਿਆ ਲੜ ਸਕਦਾ ਕੁਝ ਕਰ ਸਕਦਾ ਤਾਂ ਮੇਰਾ ਸਾਥ ਦੇ ਦਿਓ ਜਿੰਦਗੀ ਨਜ਼ਾਰਾ ਦੇਖੋਗੇ ਵਾਦਾ ਕਰਦੇ ਜਨਾ ਨਜ਼ਾਰਾ ਦੇਖੋਗੇ ਮਾਫ਼ ਨਹੀਂ ਕਰਦਾ हंकार ਨਹੀਂ ਕਰਦਾ पर मैं ਜ਼ਿੰਦਗੀ ਦੇ ਦੁੱਖ ਸੁੱਖ ਸਾਰੇ ਹੰਡਾਏ ਆ ਭਾਈ ਬਹੁਤ ਤੱਤੀਆਂ ਖੰਡੀਆਂ ਹਵਾਵਾਂ ਘਾੜ ਘਾੜ ਦਾ ਪਾਣੀ ਸਭ ਪੀ ਕੇ ਦੇਖਿਆ ਹਵਾਵਾਂ ने ਨੇ ਭਾਈ ਸਾਹਿਬ ਤੋਂ ਇਸ ਕਰਕੇ ਜ਼ਿੰਦਗੀ ਦੀ ਸਮਝ ਪਈਆ ਜਾਂ ਜਿਹੜੂ ਲੈ ਕੇ ਚੱਲਿਆ ਭਾਈ ਜਿਸ ਕਰਕੇ ਮੈਂ ਆ ਦੋ ਪਾਰਟ ਨਾਲ ਆਪਾਂ ਦੇਖ ਝਾੜੂ ਵਾਲਾ ਕੇ ਭਾਈ ਦੇ ਜਿੱਤਾ ਆ ਮੁੜ ਕੇ ਆ ਕੇ ਖੜਿਆ ਹੀ ਨਹੀਂ ਮੈਂ ਨਾਲ ਵੀ ਕਹਿਣਾ ਚਾਹੁੰਦਾ ਜਿਹੜੇ ਮੇਰੇ ਖਿਲਾਫ ਰਾਪੇ ਕਰਦੇ ਆ ਪ੍ਰਚਾਰ ਕਰਦੇ ਆ ਕਿ ਲੱਖਾਂ ਆ ਲੱਖਾਂ ਹੋਆ ਮੇਰਾ ਸਵਾਲ ਹੈ ਕਿ ਲੱਖਾਂ 20 ਤਰੀਕ ਦੀਆਂ ਵੋਟਾਂ ਨੇ 19 ਤਰੀਕ ਨੂੰ ਲੱਖਾ ਘਰੇ ਵਹਿ ਜੂਗਾ ਮੇਰੀਆਂ ਗੱਲਾਂ ਦੇ ਜਵਾਬ ਦੇ ਦਿਓ ਆ ਜਿਹੜੇ ਕਹਿੰਦੇ ਸੀ ਇਨਕਲਾਬ ਲੈ ਕੇ ਆਵਾਂਗੇ ਪ੍ਰਬੰਧ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ ਕਿ ਨਵੇਂ ਇਮਾਨਦਾਰ ਬੰਦੇ ਲੈ ਕੇ ਆਵਾਂ ਸਾਫ ਸੁਥਰੇ ਬੰਦੇ ਲੈ ਕੇ ਆਵਾਂਗੇ ਇੱਕ ਨਹੀਂ ਦੋ ਨਹੀਂ ਬਾਈ 58 ਬੰਦਿਆਂ ਨੂੰ ਟਿੱਕ ਦਿੱਤੀ ਆਵਾਦੀ ਪਾਰਟੀ ਨੇ ਜਿਹੜੇ ਵੀਰ ਆਪੀ ਅਕਾਲੀ ਦਲ ਚਾਰ ਅਬ ਸ਼ੇਖ ਸ੍ਰੀ ने किताब लिखी है ਲਿਖੀ ਹੈ ਪੰਜਾਬੀ ਜਿਹਨਾਂ ਬਾਤ ਕੀਤਾ ਹਰਜੋਤ ਨੇ ਕੇਦਰੀਵਾਲ ਦਾ ਪੂਰਾ ਕੱਚਾ ਚਿੱਠਾ ਦੇ ਚ ਪੜ ਲਓ ਲੈ ਕੇ ਕਿਹਨੇ ਪੜਨੀ ਹੋਈ ਇਹ ਕਿਤਾਬ ਦਾ ਇੱਕ ਇੱਕ ਸ਼ਬਦ ਇੱਕ ਇੱਕ ਲਾਈਨ ਕੋਲ ਦਲ ਸਾਫ਼ ਕਰ ਦੇ ਮਨ ਲਓ ਮੇਰੇ ਖਿਲਾਫ ਕੋਈ ਕਿਤਾਬ ਲਿਖੇ ਕੋਈ ਫਿਲਮ ਬਣਾ ਦੇਵੇ ਕੋਈ ਕਹਾਣੀ ਲਿਖੇ ਤਾਂ ਮੈਂ ਉਹਦੇ ਮਾਰ ਹਾਂ ਦਾ ਕੇਸ ਕਰਕੇ ਕਿ ਜਾਈ ਘਿਸੂਗਾ ਕੋਰਟਲ ਜਾਊਗਾ ਕੇਜਰੀਵਾਲ ਗੱਲ ਗੋਲ ਕਰ ਗਿਆ ਐ ਕਿਸੇ ਦੇ ਕੋਈ ਕਿਤਾਬ ਸ਼ਾਪ ਲਿਖ ਨਹੀਂ ਸਕਦਾ ਆ ਪੂਰਾ ਕੱਚਾ ਜੱਟਾ ਇੱਕ ਲੋਕਪਾਲ ਦੀ ਗੱਲ ਕਰਨ ਵਾਲਾ ਕੇਜਰੀਵਾਲ ਕਿਧਰ ਗਿਆ ਲੋਕਪਾਲ ਅੱਚ ਕੁੱਲ ਭਲਾਗੇ ਕਰਦਿਆ ਗੱਲ ਕਹਾ ਲਿਓ ਪਹਿਲੀ ਗੱਲ ਜਿਹੜਾ ਉਮੀਦਵਾਰ ਖੜਾ ਨੂੰ ਪੁੱਛੋ ਲੋਕਪਾਲ ਹੁੰਦਾ ਕੀ ਹੈ ਜਿਆ ਮੈਂ ਜੀ ਪੁੱਛ ਲਿਓ ਕੀ ਕੋਈ ਗੱਲ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਕੇਜਰੀਵਾਲ ਕਹਿੰਦਾ ਭਾਈ ਕੀ ਕਰਾਂਗਾ है ਐ ਕਿਵੇਂ ਉਹਦੀ ਸੌਰੀ ਇੰਟਰੋ ਕਹਿੰਦਾ ਸ਼ੇਰਾ है 60 ਸਾਲ ਦੂਜਿਆਂ ਨੂੰ ਲਟਾਤਾ ਪੰਜ ਇਹਨਾਂ ਨੂੰ ਲਟਾ ਦੇਾਂਗੇ ਬੇ ਲਟਾਉਣ ਨੇ ਖੜੇ ਆ ਯਾਰ ਤੇ ਪੰਜਾਬ ਪਲੇ ਲਟਾਉਣ ਨੂੰ ਰਹਿ ਗਿਆ ਖਾਤ ਰਹਿ ਗਏ ਖੂਨ ਚੂਸ ਲਿਆ ਮਾਸ ਚੂਡ ਲਿਆ ਪੱਲੇ ਕੀ ਆ ਪੰਜਾਬ स्ट्रेस करके भाई इनਾਂ ਗੱਲਾਂ ਵੱਲ ਧਿਆਨ ਦਿਓ ਮੌਕਾ ਵਾਰ-ਵਾਰ ਨਹੀਂ ਆਉਂਦਾ ਹੁੰਦਾ ਮੌਕਾ ਇੱਕੋ को ਆਉਂਦਾ ਹੈ ਪੂਰੀ ਦੁਨੀਆ ਦੀ ਨਿਗਾ ਮੌੜ ਤੇ ਆ ਪੂਰੀ ਦੁਨੀਆ ਦੀ ਆ ਜਿੰਨੇ ਕੁ ਕੈਡੇ ਆ ਕੋ ਅਮਰੀਕਾ ਆਸਟ੍ਰੇਲੀਆ ਆ ਨਿਊਜ਼ੀਲੈਂਡ ਕੋਈ ਬਾਹਰਲੇ ਜ਼ਿਲ੍ਹਿਆਂ ਦਾ ਕੋ ਬਾਹਰਲੇ ਕਿਉਂ ਆ रहे, है। रहे, है। रहे, है। है रहे हैं। ਜਿਉ ਸਮਝ ਪੈ ਗਈ ਬਾਈ ਕਹਾਣੀ ਦੀ ਵੀ ਇਨਸਾਨ ਬਾਈ ਕਿਹੜੀ ਲੜ ਰਿਹਾ ਔਰ ਮੈਂ ਆਉਣ ਬਾਅਦ ਨਸਲਾਂ ਇਰਾਈ ਲੜ ਰਿਹਾ ਅੱਜ ਤੋਂ 100 200 500 ਸਾਲ ਨੂੰ ਪੰਜਾਬ ਵਿੱਚੇ ਖੜਾ ਹੋਗਾ ਆਪਾਂ ਨਹੀਂ ਹੋਣਾ ਲੜਾਈ ਮਤ ਇਹ ਲੜ ਰਿਹਾ ਭਰਾ ਕਾਰ ਨਹੀਂ ਬਣਨੇ ਜੇ ਕਾਰ ਪੈਨਸ਼ਨਾਂ ਕੀ ਹੁੰਦੇ ਆ ਇੱਥੇ ਆਉਂਦੇ ਆ ਮੇਰੇ ਵਰਗੇ ਨਾਲ ਇੱਕ ਨਾਲ ਪੀਐਸੀਏ ਲਈ ਫਰਦੇ ਹੁੰਦੇ ਆ ਕੋਈ ਮਾਈ ਮਿਲਦੀ ਐ ਮੇ ਭਾਈ ਮੇਰੀ ਪੈਨਸ਼ਨ ਲਵਾ ਦੀ ਲੈ ਬੇਬੇ ਗੱਲ ਐ ਕੋਈ ਯਾ ਲਿਖੀ ਭਈ ਲਿਖਾਤਾ ਜੀ ਫੜਾ ਘਾ ਡਿੱ ਗਿਆ ਮੇਨੇ ਕਮਾਈ ਕਰਨੀ ਪੁੱਤਾਂ ਕਹਿੰਦੇ ਤੁਸੀਂ ਤਾਂ ਸਾਨੂੰ ਮਾਰਦ ਨੂੰ ਫਰਦੇ ਆਂ ਮਾ ਕੀ ਹੋ ਗਿਆ ਬੇਬੇ ਕਹਿੰਦੀ ਆ ਕੱਲ ਆਵਾਂ ਦੀ ਪਾਰਟੀ ਦਾ ਵੋਟਾਂ ਮੰਗਦਾ ਫਰਦਾ ਸੀ ਕਹਿੰਦੀ ਮੈਨੂੰ ਮੇਰੇ ਪੜੀਆਂ ਖਦਾਈ ਕਹਿੰਦਾ ਬੇਬੇ ਵੋਟ ਪਾਓ ਮੈਂ ਕਿਹਾ ਭਾਈ ਮੇਰੀਆਂ ਦੋ ਗੱਲਾਂ ਮੇਰੀ ਪੈਨਸ਼ਨ ਨਹੀਂ ਲੱਗੀ ਮੇਰਾ ਘਰ ਕਿ ਜਾਂਦਾ ਟਿੱਗਿਆ ਪਿਆ ਛੱਤ ਪਾਟੀ ਪਈ ਐ ਉਹ ਕਹਿੰਦਾ ਕੋਈ ਗੱਲ ਨਹੀਂ ਬੇਬੇ ਉਹ ਕਹਿੰਦੇ ਭਾਈ ਅੱਗੇ 5 ਸਾਲ ਬਾਅਦ ਆਹੀ ਲਾਰੇ ਸੁਣਦੇ ਨੂੰ ਮੈਨੂੰ 40 ਸਾਲ ਹੋ ਗਏ ਇੱਥੇ ਬਹਿ ਕੇ ਆਈ ਨੂੰ ਅੱਗੇ ਨਾ ਮੇਰੀ ਪੈਨਸ਼ਨ ਲੱਗਿਆ ਨਾ ਮੇਰਾ ਘਰ ਗਿਆ ਕਹਿੰਦਾ ਬੇਬੇ ਅਗੀ ਪੈਨਸ਼ਨ ਵੀ ਪੱਕੀ ਐ ਤੇ ਧਰਮ ਵੀ ਪੱਕਾ ਤੇਰੀ ਸੌ ਲੱਗੇ ਉਹ ਪਰ ਆਣ ਸਮਾਜ ਦੇ ਵਿੱਚ ਗੂੰਜੂਗੀ ਨਾ ਪੰਜਾਬ ਦੇ ਹੱਕਾਂ ਲਈ ਪੰਜਾਬ ਆਪ ਦੇ ਗੱਲ ਦਾ ਸਿਹਰਾ ਮੌਲਾ ਤੇ ਤੇ ਤੁਹਾਡੇ ਸਿਰ ਤੇ ਆ ਭਰਾਵੋ ਨਿਰਪਰ ਤੁਹਾਡੇ ਦੇ ਕਰਦੀ ਆ ਅਮਰੀਕ ਖੜਾ ਆਰੰਗੜ ਤੋਂ ਪੁੰਧੜ ਤੋਂ ਇਹ ਮੱਖਾ ਦੇਖਣਗੇ ਅੰਮ੍ਰਿਤਸਰ ਮੈਨੂੰ ਕਹਿੰਦਾ ਭਾਈ ਮੈਨੂੰ ਜੰਦ ਪਾਜੇ ਢਾਬੇ ਦੇ ਤਾਂ ਮੁੰਡੇ ਮਿਲੇ ਚਾਹ ਪੀ ਜਾਂਦੇ ਸੀ ਕਹਿੰਦਾ ਮੈਨੂੰ ਕਹਿੰਦੇ ਭਾਈ ਕਿਹੜਾ ਮੈਂ ਕਿਹਾ ਮੌੜ ਆ ਯਾਰ ਬੰਦੇ ਜ਼ਿਲ੍ਹੇ ਚ ਲੋਕਾਂ ਦੇ ਇਹ ਮਤਲਬ ਸ਼ਾਇਦ ਅਜੇ ਪੂਰੇ ਪੰਜਾਬ ਖੜੇ ਹੋਣਾ ਪਹਿਲੇ ਨੰਬਰ ਤੇ ਆਉਂਦੇ ਸਭ ਤੋਂ ਜ਼ਿਆਦਾ ਵੋਟਾਂ ਲ ਜਾਂਦੇ ਪੂਰੇ ਪੰਜਾਬ ਦੀ ਵੋਟ ਪੈਣੀ ਹੁੰਦੀ ਤੁਹਾਡੇ ਨਿਰਭਰ ਕਰਦਾ ਹੈ ਕਿ ਪੂਰੇ ਪੰਜਾਬ ਦੀ ਪੱਗ ਪੰਜਾਬੀਆਂ ਦੀ ਪੱਗ ਸਿਰ ਤੇ ਕਿਵੇਂ ਰੱਖਣੀ ਐ ਤਾਂ ਮੈਂ ਲੱਗਣ ਨਹੀਂ ਦਿੰਦਾ ਵਾਦਾ ਰਹੇ ਚਾਹੇ ਖੂਨ ਦਾ ਕਤਰਾ-ਕਤਰਾ ਬਹੋਣਾ ਆਪੇ ਜੇ ਬਾਹਰ ਕੇ ਜਾਊਂਗਾ ਬਾਈ ਧਾਰ ਕੇ ਤੁਰਿਆ ਹੋਇਆ ਹਾਂ ਕਰੋ ਪਿੱਛੇ ਨਹੀਂ ਹਟਦਾ ਸੋਚ ਲਿਆ ਦੇ ਵੀ ਦੇਓ ਅਮਲਾਵਲਾ ਨ ਦੇੜੇ ਨਹੀਂ ਹੋਣੇ ਹਮ ਅਮਲਾਵਲਾ ਨ ਦੇੜੇ ਨਹੀਂ ਨਾਲੇ ਜੀ ਮੰਗੀ ਸੀ ਮੈਨੂੰ ਪਹਿਲਾਂ ਸੋਚ ਕੇ ਦੇ ਦਿਓ ਅੱਜ ਹੋਰ ਸੋਚ ਕਰਕੇ ਉਸ ਸਵਾਲ ਆ ਭਾਈ ਪੁੱਛ ਲਿਓ ਮੈਂ ਆ ਸੇਤ ਤੇ ਪਹੁੰਚਾ ਹੁਣ ਆ ਪਿੰਡ ਚ ਪਹੁੰਚ ਲੇ ਸਵਾਲ ਆ ਭਾਈ ਪੁੱਛ ਜ਼ਰੂਰ ਹਾਂ ਜਰੂਰ ਬੇਬੇ ਸਮਝਾ ਕੇ ਰੜ ਜਾਂਦੇ ਆ ਉਹ ਇਹਨੂੰ ਸਮਝਾਇਆ ਨੌਜਵਾਨ ਨੂੰ ਇਹਦੇ ਦਿਮਾਗ ਕੋਲੇ ਖੜਾਇਆ ਮੈਂ ਕਿਹਾ ਕਮਲਿਆ ਤੇਰੀ ਮਾਂ ਮਰ ਜੂ ਤਿੰਨ ਭੈਣਾਂ ਨੇ ਇਕੱਲਾ ਮੁੰਡਾ ਹੈ ਉਦੋਂ ਬਾਅਦ ਸੰਭੂ ਕੌਣ ਮਰਨ ਦੇ ਕਿਨਾਰੇ ਬਾਹਾਂ ਇਹਦੀਆਂ ਸੁਨਾਰਾ ਸਰੀਜਾਂ ਨਾ ਪਰੋਂਗਾਂ ਪਤਾ ਨਹੀਂ ਲਾਦਾ ਕਿ ਤੇ ਪਿੰਨ ਲੱਗ ਜਾਂਦਾ ਚੌਣ ਜਾਨ ਬਾਈ ਕੜਾ ਬੇਬੇ ਕੜਾ ਪਤਾ ਹੈ ਕਿ ਨਹੀਂ ਪਤਾ ਪਤਾ ਥੱਲਿਓ ਥੱਲਿਓ ਨੰਬਰ ਤੇ ਐ ਥੱਲਿਓ 10ਵੇਂ ਨੰਬਰ ਤੇ ਕੜਾ ਉਹ ਮੇਰੀ ਫੋਟੋ ਵੀ ਹੋਊਗੀ ਨਾਲ ਜਿਹੜੀ ਉਹ ਝੰਡੇ ਤੇ ਉਂਗਲ ਜਿਹੜੀ ਫੋਟੋ ਆ ਫੋਟੋ ਪਛਾਣ ਲਿਓ ਨਿਸ਼ਾਨਾ ਕਈ ਵਾਰੀਓ ਪਰ ਨਾਲੇ ਦੋ ਬੰਦੇ ਖੜੇ ਹੋਗੇ ਇਹਨਾਂ ਇਨਸਾਨਾਂ ਨੇ ਮੋਮਤੀ ਨੂੰ ਮੇਰੇ ਜੱਪੈਨ ਦਾ ਮੋਮਤੀ ਵਾਲਾ ਜਿੱਤ ਗਿਆ 20 ਲੱਖ ਰੁਪਏ ਨਾ ਮਾਰ ਗਿਆ 20 ਲੱਖ ਰੁਪਏ ਲਾ ਕੇ ਪਾਣੀਆਂ ਨੂੰ ਸਾਂਭਣ ਵਾਲਾ ਸਾਡਾ ਰਵਾਇਤੀ ਘੜਾ ਇਸ ਵਾਰ ਰਿੰਜਾਂ ਦੇ ਪਾਣੀ ਛੱਡ ਕੇ ਘੜੇ ਦੇ ਪਾਣੀ ਤੇ ਆ ਜਾਓ ਦੇ ਰਿਵਾਜ ਵੀ ਬਹੁਤ ਕਰਦੇ ਆਪਾਂ ਲੋਕਾਂ ਇਸ ਕਰਕੇ ਇੰਨੀਆਂ ਮੇਰੀਆਂ ਬੇਚਕੀਆਂ ਸੀ ਹਾਲੋ ਬੇ ਪਾਣੀ ਦੇ ਖਾਦੀ ਘਰੀ ਬੈਠ ਕੇ ਪਾਣੀ ਭਰਦੇ ਪਾਣੀ ਕਿਵੇਂ ਆਉਗਾ ਨਹਿਰੀ ਬੰਦੀ ਆ meri bandi a pehla kareta hai ki ohna ne pani bharwa banda yaar ne ban ke photo bas film mar dakkhe ik das da ka saukhaya banda par par suno thor das da gal dekho meri gal taan na suno insaan ne is da dard nahi hega siyadana de andar eh bande nu sirf ek ਇਹ ਦੇਖੋ ਦਿੱਲੀ ਨੂੰ ਪਾਣੀ ਲੁੱਟ ਕੇ ਲੈ ਗਏ ਰਾਜਸਥਾਨ ਨਦੀ ਹੈ ਦਿੱਲੀ ਨੂੰ ਜਾਂਦੀ ਹੈ ਹਾਂ ਜੀ ਹਮਾ ਚਲਤੋਂ ਉਹਦਾ 12 ਕਰੋੜ ਰੁਪਇਆ ਸਾਲਾਨਾ ਪਾਣੀ ਦਾ ਦਿੱਲੀ ਹਮਚਲਦੀ ਹੈ ਪਰ ਆਪਣੇ ਕੋਲੇ ਆਪਣੇ ਪਾਣੀ ਦਾ ਕੋਈ ਮੁੱਲ ਨਹੀਂ ਦਿੱਤਾ ਜਾਂਦਾ ਨਹਿਰਾਂ ਦੇ ਪਾਣੀ ਸਾਡੇ ਸੁੱਕ ਚਲੇ ਜਾਂ ਵੀ ਹੋਦੇ ਇਹਨਾਂ ਬਾਜੇ ਬੱਚਾ ਫੈਕਟਰੀਆਂ ਦਾ ਗੰਦਾ ਕਾਰਖਾਨਿਆਂ ਦਾ ਗੰਦਾ ਸੀਵਰੇਜ ਦਾ ਪਾਣੀ ਪਾਈ ਜਾਂਦੇ ਆ ਉਹ ਪੀਂਦੇ ਕਿੱਥੇ ਪਾਣੀ ਆਪਣੇ ਇੰਨਾ ਜਣ ਜਲੇਲੀਮ ਚਲਿਆ ਗਿਆ ਪਾਣੀ ਦੇ ਵਿੱਚ ਇਹ ਕਿਵੇਂ ਆਪਾਂ ਬਚਾਂਗੇ ਨਾ ਤਾਂ ਤੇਰਲਾ ਪੀਣ ਵਾਲਾ ਰਿਹਾ ਚੰਗਾ ਰਿਹਾ ਨਾ دریاਵਾਂ ਦਾ ਤੁਹਾਡੇ ਸਾਥ ਤੁਹਾਡੇ ਸਹਿਯੋਗ ਦੀ ਲੋੜ ਹੈ ਸੋ 20 ਤਰੀਕ ਨੂੰ ਸੋਚ ਕੇ ਸਮਝ ਕੇ ਖੜ੍ਹਦੇ ਹੋ ਮਸ਼ੀਨ ਕੋਲੇ ਉਹ ਕਈ ਵਾਰੀ ਕਾਲੀ ਕਰਦੇ ਹੁੰਦੇ ਵੀ ਕਲੋ ਕਾਲੀ ਭਾਈ कर ਪਾਉਂਗਾ ਕਹਾਂ ਪਾਉਂਗਾ ਅਗਲੇ ਪਾਣੀ ਹੈ ਕਿ ਨਹੀਂ ਭਾਈ 20 ਸੈਕਿੰਡ ਸੋਚਾਂ ਐ ਖੜ ਕੇ ਰਾਤ ਨੂੰ ਮੰਜੇ ਦੇ ਪਏ ਸੋਚ ਲਿਓ ਵੀ ਕੱਲ ਨੂੰ ਵੋਟ ਪਾਉਣ ਜਾਣੀ ਐ ਤੜਕੇ ਜਾਨ ਤੇ ਸਕੂਲ ਵਾਲ ਨੂੰ ਸੋਚ ਲਿਓ ਕਿ ਵੋਟ ਪਾਉਣ ਚੱਲੇ ਆਂ ਫਿਰ ਖੜ ਕੇ ਕੀ ਸਾਡੇ ਲਈ ਕਰ ਸਕਦਾ ਫਿਰ ਮੈਨੂੰ ਦੇ ਲਾ ਦਿਓ ਫਿਰ ਮੈਨੂੰ ਪੂਰਨ ਉਮੀਦ ਹੈ ਸੋ ਧੰਨਵਾਦ ਸਾਰਿਆਂ ਦਾ ਹੁਣ ਸਹਿਮਤ ਹੋ ਬਈ ਪਿੰਡ ਵਾਲੋ ਵਾਹ ਘੜੀਆਂ ਕਰਕੇ ਦੱਸੋ ਵਾਹ ਘੜੀਆਂ ਕਰਕੇ ਬਈ ਦੋਨੇ ਕਹਾ ਵਾਹ ਕਰਕੇ ਦੱਸੋ ਸਹਿਮਤ ਹੋ ਪੂਰੇ ਗੱਲ ਕਹਿਣਾ ਮੌਕਾ ਮੌਕਾ ਵਾਰ-ਵਾਰ ਨਹੀਂ ਆਉਣਾ ਮੁੜ ਕੇ ਪੱਲੇ ਪਹਿਣਾ ਨਹੀਂ ਹੱਥ ਮਲਦੇ ਰਹਿ ਜਾਓਗੇ ਮੌਕਾ 5 ਸਾਲ ਕੋਈ ਪੰਜਾਬ ਕੋਈ 50 ਸਾਲ ਦਾ ਸਮਾਂ ਨਹੀਂ ਬੇਨਤੀ ਕਰਦਾ ਧੰਨਵਾਦ ਸਾਰੀਆਂ ਮਾਵਾਂ ਦਾ ਪਹਿਣਾ ਦਾ ਬੇੜਕਾਂ ਦਾ ਨੌਜਵਾਨਾਂ ਦਾ ਹੁਣ ਨਹੀਂ ਲੋਕ ਹੁਣ ਲੋਕਾਂ ਨੇ ਤੋ ਲੱਡੂ ਵੰਡਨੇ ਆ ਭਾਈ ਖਾ ਲਓ ਸਾਰੇ ਲੱਡੂ ਖਾ ਕੇ